ਚੱਲ ਨੇ ਬਹੁਤ ਬਦੀਕੀਆਂ ਚੱਲੀਆਂ ਅੱਖਾਂ ਚੋਂ ਅਥਰੂ ਮੁੱਖਗੇ ਰੋ ਰੋ ਕੇ ਗਰੀਬੀ ਨੂੰ पता है ਦੇ ਸਾਰੇ ਘਰਾਂ ਦੇ ਨਕਸ਼ੇ ਮੈਨੂੰ ਪਤਾ ਹੈ ਉਹੀ ਚੁੱਲ੍ਹਾ ਚੁੱਲ੍ਹਾ ਤਾਂ ਆਖਦੀ ਨਹੀਂ ਆਟਾ ਦਾ ਪ੍ਰਾਂਤ ਨਹੀਂ ਰਜਾਈਆਂ ਚ ਲੋਗੜ ਹੈ ਨਹੀਂ ਕਿਤੇ ਕਿਤੇ ਇਨੂ ਲੈ ਲੈ ਕੇ ਸਿਰ ਤੇ ਇਨੂਆਂ ਦੇ ਨਿਸ਼ਾਨ ਦਾ ਵੀ ਨਹੀਂ ਰਤਾ ਮਿਲਦਾ ਪੰਡਾਂ ਟੋਹਦਿਆਂ ਨੂੰ ਬੱਠੜ ਟੋਹਦਿਆਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਹਰ ਵਾਰੀ ਐਂ ਸੋਚ ਰਹਿੰਦੇ ਆ ਲੈ ਵੀ ਇਹ ਤਾਂ ਕੀ ਜਵਾਬ ਆ कर देंगे जी, ਉਹ कर देंगे जी ਸੋ ਮੈਂ ਤਾਂ ਇਹ ਕਹਿਣਾ ਚਾਹਣਾ ਤੁਹਾਨੂੰ ਕਿ ਇਹ ਪਤਾ ਕੀ ਕਿਉਂ ਇਦਾਂ ਕਰਦੇ ਨੇ ਸਰਕਾਰੀ ਸਕੂਲਾਂ ਦੀ ਪੜਾਈ ਜਿਹੜੀ ਉਹ ਕਿਉਂ ਰੁਕੀ ਹੋਈ ਹੈ ਇਹਨਾਂ ਜਾਣ ਕੇ ਇਦਾਂ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ੍ਹ ਗਿਆ ਨਾ ਤੇ ਅਫਸਰ ਬਣ ਗਿਆ ਜੇ ਅਫਸਰ ਬਣ ਗਿਆ ਇਹ ਉਹਦੇ ਘਰ ਦੀ ਗਰੀਬੀ ਚੱਕ ਦੇ ਜੇ ਗਰੀਬੀ ਚੱਕੀ ਤੜਕੀ ਤੜਕੀ ਅਰਜ਼ੀਆਂ लेके ਕੇ ਹੱਥ के ਕੇ ਲੈ ਲੇ ਕੌਣ ਖੜੂ ਆਪਾਂ ਲੈਣਾ ਨਾ ਬਸ ਅਸੀਂ ਕੀ ਕੀਤਾ ਦਿੱਲੀ ਚ ਸਰਕਾਰੀ ਸਕੂਲ ਇੰਨੇ ਵਧੀਆ ਬਣਾਤੇ ਕਿ ਪ੍ਰਾਈਵੇਟ ਤੋਂ ਵੀ ਵਧੀਆ ਰਿਜ਼ਲਟ ਆਉਂਦਾ ਕੱਲੇ 1 ਸਾਲ ਚ ਆਪੇ ਸਿਖ ਨਹੀਂ ਸਕਦਾ 2.5 ਲੱਖ ਮਾਪਿਆਂ ਨੇ ਆਪਣੇ ਬੱਚੇ ਪ੍ਰਾਈਵੇਟ ਚੋਂ ਉਠਾ ਕੇ ਦਿੱਲੀ ਚ ਸਰਕਾਰੀ ਚ मैं आप ਦੇਖ ਕੇ ਇੱਕ ਡੀਸੀ ਦਾ ਬੱਚਾ ਇੱਕ ਜੱਜ ਦਾ ਬੱਚਾ ਤੇ ਇੱਕ ਰਿਕਸ਼ੇ ਵਾਲੇ ਦਾ ਜੱ ਝੁੱਗੀ ਝੋਪੜੀ ਵਾਲੇ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਇੱਕੋ ਕਿਤਾਬ ਪੜ੍ਹਦੀ ਆਪਾਂ ਨੂੰ ਕਿਤਾਬਾਂ ਹੀ ਨਹੀਂ ਮਿਲਦੀਆਂ ਉਹ ਜਿਹੜੇ ਅਫਸਰ ਬਣਾਉਂਦੀਆਂ ਨੇ ਲੈ ਕਰੋ ਸ਼ਰਤ ਲਾ ਆਪਾਂ ਇੱਥੇ ਬਿਨੇ ਚਾਰ ਬੱਚੇ ਜਿਹੜੇ ਸ਼ਹਿਰ ਨੇ ਉਹਨੂੰ ਲੈ ਨਹੀਂ ਸੈਂਪਲ ਲੈਣ ਚਾਹ ਲਾ ਤਵਾ ਉੱਥੇ ਦਬਾਓ ਦਾਖਲਾ ਉੱਥੇ ਸੁਖਵੀਰ ਵੱਲ ਹੋਰੀ ਜਿੱਥੇ ਪੜੇ ਨੇ ਮਜੀਠੀ ਹੋਰੀ ਪੜੇ ਨੇ ਫੀਸ ਕਰਾ ਦਿਓ ਮਾਮਫਲ 2 ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਾਸਟ ਕੌਣ ਆਉਂਉ ਫਾਸਟ ਹੋ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਨੇ ਫਾਸਟ ਸਾਡੇ ਬਾਣ ਦੇ ਮੰਜੇ ਵਾਲੀ ਆਉਂਦੇ ਹਾਂ ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਸੀ ਨਾ ਕਿਸਾਨਾਂ ਨੂੰ ਉਹਨਾਂ ਦੇ ਈ ਪੁੱਤ ਸਾਰੇ ਤੇ ਆਪਣੇ ਸਾਡੇ ਪਿੰਡ ਦੇ ਦੋ ਮੁੰਡੇ ਸ਼ਹੀਦ ਹੋਏ ਨੇ ਉਹ ਆਪਣਾ ਮੇਰੇ ਮਿੰਤਰ ਸੀਗੇ ਉਹ ਦੋਨੇ ਅਸੀਂ ਉਹਨਾਂ ਦਾ ਬੁੱਤ ਵੀ ਲਾਇਆ ਉਹਨਾਂ सारे लीडर ने सारे ਸਾਲ साल ਉਮਰ ਚ ਬਾਲ ਸਾਹਿਬ ਫੇਰ ਕਾਗਜ ਭਰੀ ਜਾਂਦੇ ਨੇ ਤਾਂ ਸੋਹੱਦ ਦਾ ਕੋਈ ਹੈ ਗੋਲੀਆਂ ਖਾਣ ਨੂੰ ਅਸੀਂ ਧੱਕੇ ਖਾਣ ਨੂੰ ਅਸੀਂ ਮਣਾਈਆਂ ਖਾਣ ਨੂੰ ਇਹ ਆ ਜਾਂਦੇ ਇਹਨੇ ਕੰਮ ਨੂੰ ਪਿਆ ਜੇ ਗਲੀਆਂ ਨਾਲੇ ਇਹਦਾ ਗਲੀਆਂ ਨਾਲੇ ਨਹੀਂ ਬਣੇ ਜੇ ਸਾਡੇ ਧਰਮ ਸਾਹਿਬ ਹੀ ਆਹ ਵਿਚਾਰੀ ਖੜੀ ਹੈ ਅੱਜ ਤੱਕ ਇਹ ਪੂਰ ਨਹੀਂ ਜੜੀ ਇਹਨੂੰ ਲੱਖ ਆ ਜਿੰਦਾ ਜਿੰਨਾ ਵੀ ਹੁਣ ਤੱਕ ਮੇਰੇ ਕੋਲੇ ਸੱਤ ਸੱਤ ਤੋਂ ਐਮਪੀ ਆ ਮੈਂ ਕਦੇ ਵੀ ਇਸੇ ਅੱਧੇ ਕੰਮ ਵਾਸਤੇ ਪੈਸੇ ਦਿੱਤੇ ਮੈਂ ਮੈਂ ਕੀ ਕਰਦਾ ਖਰਚ ਕਰ ਲੋ ਜਿਵੇਂ ਮੰਗਵਾ ਲਿਆ 10 ਲੱਖ ਰੁਪਏ ਲੈ ਕੇ ਕਹਿੰਦੇ ਚਾਰ ਕਮਰੇ ਬਣਾਉਣੇ ਬਣਾਉਣੇ ਮੈਂ ਕਿਹਾ ਵੀ ਕੰਮ ਕਰ ਦੇ ਮੈਨੂੰ ਮੈਂ ਥੋੜਾ ਜ਼ਿਆਦਾ ਹੁੰਦਾ 10 ਲੱਖ ਰੁਪਏ ਦਿੱਤਾ ਮੈਂ ਕਿਹਾ ਕੰਮ ਕਰ ਲੈਬਰ ਥੋਣ ਨਾ ਨਰੇਗਾ ਚੁਕਾਉਣੇ ਨਾ ਤਾਂ ਨਰੇਗਾ ਇਹਨੂੰ ਕੰਮ ਮਿਲੂ ਨਾਲੇ ਥੋੜੇ ਪੈਸੇ ਵਾਜ ਜਾਣਗੇ ਕਿਉਂਕਿ ਪੈਸੇ ਨਰੇਗਾ ਤੋਂ ਆਉਣ ਕਰ ਉਹਨੂੰ ਤੇ ਤੁਸੀਂ ਵੱਧ ਵੱਧ ਕੰਮੇ ਪਾਲੇ ਤੇ ਨਾਲੇ ਤੇ ਲੋਕਾਂ ਨੂੰ ਕੰਮ ਮਿਲ ਗਿਆ ਨਰੇਗਾ ਨਾਲੇ 87900 ਕੁ ਰੁਪਈਆਂ ਪਹਿਲੀ ਵਾਰ ਕਿ ਲੋਕ ਗ੍ਰਾਂਟ ਕੇ ਪੈਸੇ ਵਾਪਸ ਕਰਦੇ ਲੀਡਰ ਮਾਨ ਹੋ ਜਾਣ ਲੋਕਾਂ